ਆ ਦੇਖ ਲੋ ਜੀ ਆ ਦਿਖਾਓ ਆ ਕੀ ਨਾਮ ਹੈ ਨਾਮ ਕੀ ਤੁਹਾਡਾ ਐਸਐਸ ਸਤਪਾਲ ਸਿੰਘ ਐਸਐਸ ਹੀ ਸਤਪਾਲ ਸਿੰਘ ਨੇ ਇੱਥੇ ਰਜਿੰਦਰਾ ਹਸਪੀਟਲ ਚੌਂਕੀ ਚ ਦੇ ਇਹ ਇਥੇ ਲੰਗਰ ਬੰਦ ਕਰਾਉਣ ਆਏ ਨੇ ਤੁਹਾਨੂੰ ਫੋਨ ਕਰੀ ਅੱਜ ਤੱਕ ਗੁਰਾਂ ਦਾ ਚਲਾਇਆ ਹੋਇਆ ਕੋਈ ਬੰਦ ਨਹੀਂ ਕਰਾ ਸਕਿਆ ਵੈਸੇ ਨਹੀਂ ਤੁਸੀਂ ਉਹਨਾਂ ਉਹ ਰੋਟੀ ਤੇ ਸਬਜ਼ੀ ਤਰਉਣ ਲੱਗੇ ਸੀ ਤੁਸੀਂ ਉਹਨਾਂ ਨੂੰ ਰੋਕ ਰਹੇ ਹੋ ਮੈਂ ਤਾਰੂਗਾ ਕੋਈ ਨਸਬਤਾ ਥੋੜੀ ਹੈ ਇਹ ਕਮਾਲ ਕਰਦਾ ਮੈਡੀਕਲ ਕਲੋਨਟ ਆ ਪ੍ਰੋਵੀਜ਼ਨ ਉਹਨੇ ਦੇਣੀ ਆ ਮਹਾਤਾ ਤੋਂ ਨਹੀਂ ਲਾਉਂਦੇ ਐਦ ਕੀ ਬਰਤਾਲ ਨੇ ਇਹਨੂੰ ਕੀ ਕਰੀਏ ਸਿਟਾਂਗੇ ਇਹਨੂੰ ਸਿੜਦੀ ਐ ਐਂ ਦੱਸੋ ਸਾਡੀ ਬੇਨਤੀ ਮੰਨਦੇ ਤੁਸੀਂ ਅਸੀਂ ਆ ਸਿੜਦੀ ਐ ਜੀ ਹੁਣ ਅਸੀਂ ਬੇਨਤੀ ਕਰ ਰਹੇ ਹਾਂ ਉਹ ਲਾ ਲੋ ਬਾਹਰ ਰੋਡ ਤੇ ਲਾ ਲੋ ਆ ਸੜਦੀ ਪਈ ਐ ਜਿਹੜੀ ਇੱਥੇ ਲੋਕ ਨੀੜੀ ਨੇ ਇੱਥੇ ਲੋਕਾਂ ਨੂੰ ਲੋਡ ਐ ਇੱਥੇ ਲੋਕਾਂ ਨੂੰ ਲੋਡ ਐ ਤੁਸੀਂ ਇੱਥੇ ਨਹੀਂ ਲਵਾਉਣ ਦੇ ਰਹੇ ਨਹੀਂ ਲਗਣ ਉਹ ਨਹੀਂ ਨਹੀਂ ਅਸੀਂ ਵੇਸਟ ਕਰੀ ਤੀ ਫਿਰ ਦੇਖੋ ਲਾਉਂਦੇ ਇਹ ਤਾਂ ਜਦੋਂ ਸਾਨੂੰ ਹੁਕਮ ਆ ਗਿਆ ਬੰਦ ਕਰਾਉ ਭਾਈ ਕੀ ਨਾ ਚੱਲ ਰਿਹਾ ਸਾਰੇ ਹਰਦਾ ਆਪ ਬੇਚ ਰਿਹਾ ਹੈ ਨਾ ਅੱਗੇ ਅੱਗੇ ਦੋ ਬਸ ਐਂਡ ਜੀਆ ਪਰ ਉਹ ਉਹ ਤੁਮ ਕੁੰਮਦਾ ਉਹਨਾਂ ਕੋਲ ਗੱਲ ਪੈ ਹੁਣ ਤੇ ਲੱਗਿਆ ਬਾਈ ਲਾ ਲੈਣਾ ਨਾ ਬਿਲਕੁਲ ਨਹੀਂ ਇਹ ਫੇ ਆਪਰੇ ਜੋ ਮੈਂ ਬੰਦ ਕਰਾਣਾ ਬੰਦ ਕਰੂ ਯਾ ਆ ਲੱਗਿਆ ਵਾਜੀ ਹੁਣ ਇਹਨੂੰ ਲੱਗ ਲੈਣ ਦੋ ਆ ਦੋੜ ਆ ਦੋੜ ਪ੍ਰੋਫੈਸ਼ਨ ਲੈ ਕੇ ਆ ਬੰਦਾ ਹੀ ਦੇਖ ਲੋ ਸਾਨੂੰ ਤਾਂ ਕਰ ਰਿਹਾ ਲੰਗਰ ਨਹੀਂ ਲਾਉਂਦਾ ਆ ਲਾ ਲਓ ਉਹਨਾਂ ਨਾਲ ਵੀ ਗੱਲ ਕਰ ਲੋ ਠੀਕ ਹੈ ਉਹਨਾਂ ਦਾ ਠੀਕ ਹੈ ਕਦੇ ਬੰਦ ਕਰਾਓ ਅਸੀਂ ਬੰਦ ਕਰਾਉਣ ਆ ਗਏ ਆ ਉਹਨਾਂ ਨਾਲ ਗੱਲ ਕਰ ਲੋ ਕਹਿੰਦੇ ਸੀ ਵੀ ਪਰਮਿਸ਼ਨ ਦੋ ਤੱਕ ਨਹੀਂ ਤੇ ਦਿੱਕਤ ਦਿੱਤੀ ਨਹੀਂ ਮਤਾਂ ਸੀ ਉਹਨਾਂ ਨੂੰ ਕੀ ਫਿਰ ਕੋਈ ਮਾੜੀ ਚੀਜ਼ ਕਰਦੇ ਹਾਂ ਹੈ ਤਾਂ ਲੰਗਰ ਉਹ ਚੰਗੀ ਕਰਦੇ ਹੋ ਪਰ ਪਰਮਿਸ਼ਨ ਆ ਵੀ ਕਿਤੇ ਕੋਈ ਮੇਰੇ ਵੀਰ ਮੈਨੂੰ ਪਤਾ ਲੰਗਰ ਆ ਠੀਕ ਹੈ ਅਸੀਂ ਕਿਹੜਾ ਜਾਣ ਨਹੀਂ ਗਏ ਸਿਰੋ ਹੀ ਵੀ ਜਾ ਕੇ ਬੰਦ ਕਰਾਓ ਬੰਦ ਕਰਾ ਰਹੇ ਬੰਦ ਕਰ ਮੈਂ ਬਸ ਫੋਨ ਆਇਆ ਮਤਲਬ ਕਰਾਉਣ ਆਇਆ ਫੋਨ ਕਰਾ। ਇਹ ਆ ਸਾਨੂੰ ਇਹ ਮਰੀਜ਼ ਨੇ ਕਿਹਾ ਇਹਦਾ ਨਿਰਭਰ ਹੈਗਾ ਇਹ ਤਾਂ ਮਰੀਜ਼ ਨੇ ਇਹ ਆ ਤੁਸੀਂ ਫਿਰ ਉਹ ਹੀ ਸਹਿਮਤ ਤਾਂ ਨੌਕਰੀ ਖਤਰੇ ਪਾ ਲਈਏ ਤੁਹਾਡੇ ਨਾਲ ਸਹਿਮਤ ਹੋਗੇ ਨੌਕਰੀ ਅਗਲਾ ਕਰੂਗਾ ਸ਼ਿਕਾਇਤ ਕਰੂਗਾ